ਹਾਂਜੀ जी ਜੀ जी ਚੱਲ चल ਤੇ ਕਮੈਂਟ कमेंट ਦਿਓ ਮਾੜਾ ਜਿਹਾ ਕਮੈਂਟ ਕਰਕੇ ਵੀ ਕਿਵੇਂ ਬਾਈਬੂ ਸਹੀ ਹੁੰਦੀ ਆ ਵੀ ਕਿਵੇਂ ਆ ਸਿਸਟਮ ਇਹ ਦੱਸ ਦਿਓ ਗੱਲ ਜਿਹੜਾ ਰੇੜੀਆਂ ਵਾਲਾ ਮੁੱਦਾ ਆ है ਹੈ ਵਾ ਗੱਲ ਉਹਦੇ ਤੇ ਹੀ ਕਰਨੀ ਆ ਚਾੜੂ ਵਾਲੇ ਪ੍ਰਸ਼ਾਸਨ ਤੋਂ ਫੋਨ ਕਰਾਈ ਜਾਂਦੇ ਆ ਹੋਰ ਇਹਨਾਂ ਦੇ ਛੋਟੇ ਮੋਟੇ ਸਿੱਧੀ ਗੱਲ ਆ ਵੀ ਅਸੀਂ ਕਾਲੀ ਕਾਂਗਰਸੀਆਂ ਨੂੰ 70 ਸਾਲ ਬੋਲੇ ਨਹੀਂ ਤਾਂ पाया ਉਹਨਾਂ ਨੇ ਗੰਦ ਪਾਇਆ ਤਾਂ ਹੀ ਉਹਨਾਂ ਨੇ ਲੁੱਟਿਆ ਕੁੱਟਿਆ ਜੇ ਹੁਣ ਤੁਸੀਂ ਮਾੜੀ ਮੋਟੀ ਗਲਤੀ ਕਰੋਗੇ ਜੇ ਬੋਲਾਂਗੇ ਫੇਰ ਹੀ ਹੱਲਾ ਹੁਣ ਵਿੱਚ ਕਹਿੰਦੇ ਅਜੇ ਮਹੀਨਾ ਹੋਇਆ ਇਹਨਾਂ ਨੂੰ ਵੱਧ ਟਾਈਮ ਦੇ ਦਿਓ ਐਂ ਕਰ ਦਿਓ ਯਾਰ ਮੇਰੀ ਗੱਲ ਇਹ ਸੁਣ ਲਓ ਚਿੱਟਾ ਤਾਂ ਘੰਟੇ ਜਬੰਦ ਕੀਤਾ ਜਾ ਸਕਦਾ ਚਿੱਟਾ ਤਾਂ ਨਹੀਂ ਕੋਈ ਵੱਡੀ ਗੱਲ ਚਿੱਟੇ 'ਚ ਕੀ ਟਾਈਮ ਦੇਣਾ ਉਹਦਾ ਆਥਰ ਨੂੰ ਐਸਐਸਪੀ ਨੂੰ ਕਰਕੇ ਗੱਲਾਂ ਇਹ ਆ ਵੀ ਜਿੰਨਾ ਚਿਰ ਕੰਢੀ ਚ ਸਾਹ ਉਹਨਾਂ ਚਿਰ ਸੱਚ ਬੋਲਾਂਗੇ ਜੀ ਨੇ ਕੁਝ ਕਰਨਾ ਜਿਹੜਾ ਕੁਝ ਕਰਨਾ ਪਰਚਾ ਦਰਜ ਕਰਨਾ ਜੋ ਕੁਝ ਕਰਨਾ ਕਰ ਲੂ ਗੱਲਾਂ ਜਮਾ ਸੱਚੀਆਂ ਕਰਾਂਗੇ ਆਵਾਰਾ ਪਸ਼ੂ ਫਿਰਦੇ ਆ ਰੋਡਾਂ ਤੇ ਐਕਸੀਡੈਂਟ ਕਰੀ ਜਾਂਦੇ ਉਹਨਾਂ ਦਾ ਹੱਲ ਕੱਢ ਦਿਓ ਜੇ ਰੇੜੀਆਂ ਵਾਲੇ ਐਕਸੀਡੈਂਟ ਕਰਦੇ ਆ ਭੂਗ ਵਾਲੀਆਂ ਟਰਾਲੀਆਂ ਫਿਰਦੀਆਂ ਹੋਰ ਕਿੰਨਾ ਕੁਝ ਹੋਈ ਜਾਂਦਾ हां आदि रोटी रोजगार ਲਈ ਮਸਾਂ ਕੰਮ ਕਰਦੇ ਆ ਛੋਟਾ ਮੋਟਾ ਰੇੜੀ ਵਾਲਾ ਇਹ ਵੀ ਤੁਸੀਂ ਬੰਦ ਕਰਾਈ ਜਾਂਦੇ मैं ਹੁਣ ਤੁਹਾਨੂੰ ਮੈਂ ने ਦੱਸਦਾ तो ਨੇ ਵੋਟਾਂ ਤੋਂ ਪਹਿਲਾਂ ਲੱਖਾਂ ਰੁਪਏ ਲਾ ਕੇ ਸੋਸ਼ਲ ਮੀਡੀਆ ਤੇ ਆਪਦੇ ਬੰਦੇ ਭਾਇਆ ਵੇ ਦਿੱਲੀ ਤੋਂ ਘਟੋ ਘਟ ਉੱਥੇ 5-10 ਹਜ਼ਾਰ ਕੰਪਿਊਟਰ ਇਹਨਾਂ ਦਾ ਧਰਿਆ ਵੇ ਉੱਥੇ ਬਣਾਈਆਂ ਵੇ ਫੇਕ ਐਡੀਆਂ ਕੁੜੀਆਂ ਦੇ ਨਾਂ ਤੇ ਮੁੰਡਿਆਂ ਦੇ ਨਾਂ ਤੇ ਪੁੱਠੀਆਂ ਸਿੱਧੀਆਂ ਐਡੀਆਂ ਬਣਾਈਆਂ ਵੇ ਜਦੋਂ ਉਹਦੀ ਇਹੇ ਮਾਪਿਆਂ ਇੱਕ ਕਰਦੇ ਆ ਫੇਸਬੁੱਕ ਤੇ ਇਹ ਗਾਲਾਂ ਕੱਢਦੇ ਆ ਇਹ ਵੀ ਇੱਕ ਹਿਸਾਬ ਨਾਲ ਗੈਂਗ ਆ ਗੈਂਗ ਇਹੇ ਦਬਾਉਣਾ ਚਾਹੁੰਦੇ ਆ ਇਹ ਗਰੀਬਾਂ ਨੂੰ ਦਬਾਉਣਾ ਚਾਹੁੰਦੇ ਆ ਜਿਹੜਾ ਵੀ ਇਹਨਾਂ ਦੇ ਵਿਰੁੱਧ ਬੋਲਦਾ ਏ ਡਿਕਟੇਟਰ ਆ ਇਹ ਤੁਹਾਨੂੰ ਪਤਾ ਵੀ ਤਾਨਾ ਸਾਹੀ ਆ ਕੇਜਰੀਵਾਲਾ ਜਿੱਥੇ ਤੁਸੀਂ ਚੰਗਾ ਕੰਮ ਕਰੋਗੇ ਭਗਵੰਤ ਮਾਨ ਨੂੰ ਹਜੇ ਨਹੀਂ ਗਲਤ ਕਹਿ ਸਕਦੇ ਕਿਉਂਕਿ ਕੇਜਰੀਵਾਲ ਦੀ ਚੱਲ ਰਹੀ ਹੈ ਕੇਜਰੀਵਾਲ ਹੀ ਗੰਦ ਪਾ ਰਿਹਾ ਉਹੀ ਆਪਣੇ 80 ਬੰਦੇ ਕਮਾਂਡੋ ਦੇ ਲੈ ਗਿਆ ਆਪਣੀ ਉਹ ਜਹਾਜ਼ ਵਰਤ ਰਿਹਾ ਪੰਜਾਬ ਵਾਲਾ ਜਿੰਨੇ ਵੀ ਪੁੱਠੇ ਸਿੱਧੇ ਕੰਮ ਹੁੰਦੇ ਆ ਪੰਜਾਬ ਨੂੰ ਲੁੱਟਣ ਘਸੁੱਟਣ ਦੇ ਰਾਗ ਵਿੱਚ ਅੱਡਾ ਕੇਜਰੀਵਾਲ ਇਹ ਗੰਦ ਪਾ ਰਿਆ ਤੇ ਭਗਵੰਤ ਮਾਨ ਨੂੰ ਇਹ ਕਹਿਣਾ ਵੀ ਤੁਸੀਂ ਇਹਦਾ ਬਾਈ ਮੂਰੀ ਨਾ ਬਣ ਤੇਰਾ ਕਰਕੇ ਪੰਜਾਬ ਦੇ ਨੇ ਵੋਟਾਂ ਮਈਆਂ ਸਾਰਾ ਕੁਝ ये ਪਾਸੇ ਆੜ ਜਾ ਪਾਰਟੀ ਤੋਂ ਬਾਕੀ ਮੈਨੂੰ ਤਾਂ ਲੱਗਦਾ ਨਹੀਂ भी कोई एम ਜਾਂ ਕੋਈ ਹੋਰ ਇਹਨਾਂ ਵਿਰੁੱਧ ਬੋਲੂਗਾ ਪ੍ਰਾਣੀਆਂ ਕਾਰਾਂ ਬੰਦ ਕਰੋ ਗੱਲ ਸਹੀ ਆ ਹੋਰ ਵੀ ਯਾਰ ਤੁਸੀਂ ਆ ਇਹਨਾਂ ਨੂੰ ਹੀ ਫੜ ਲਓ ਨਾ ਆ ਯਾਰ ਕਿੰਨੀਆਂ ਗਾਈਆਂ ਵਾਰੇ ਪਸ਼ੂ ਹੋਰ ਕਿੰਨੇ ਫਿਰਦੇ ਨੇ ਰੋਜ਼ ਐਕਸੀਡੈਂਟ ਕਰਾਉਂਦੇ ਆ ਸਿੱਧਮ ਸਿੱਧੀ ਕਾਰ ਹੀ ਖਤ ਜਦੋਂ ਕਾਰ ਵਿੱਚ ਵਜਦੀ ਆ ਗਾਂ ਨਾਲ ਕਾਰ ਹੀ ਖਤਮ ਹੋ ਜਾਂਦੀ ਆ ਹੋਰ ਕਿੱਡੇ ਨੁਕਸਾਨ ਹੁੰਦੇ ਆ ਭੂਗਾ ਜਾਂ ਚਿੱਟਾ बंद ਕਰ ਲੋ ਹੋਰ ਕੀ ਕੁਸ ਹੋਈ ਜਾਂਦਾਗਾ ਫੇਰ ਐਮਐਲਏ ਨੂੰ ਕੱਲੇ ਐਲਾਨ ਕਰੀ ਜਾਂਦੇ ਹੋ ਐਮਐਲਏ ਨੂੰ ਤਨਖਾਹ ਮਿਲੀ ਜਾਂਦੀ ਹੈ ਪੈਨਸ਼ਨਾਂ ਮਿਲੀ ਜਾਂਦੀਆਂ ਉਹਦਾ ਹੱਲ ਕੱਢ ਲੋ ਕੱਲੇ ਐਲਾਨਾਂ ਨਾਲ ਤਾਂ ਨਹੀਂ ਕੁਸ ਹੋਣਾ ਵਿਧਾਨ ਸਭਾ ਚ ਨੋਟੀਫਿਕੇਸ਼ਨ ਲਿਆਓ ਭਗਵੰਤ ਸਤਾਮਾਨ ਤੈਨੂੰ ਇਹ ਬਦਨਾਮ ਕਰਨੀਆਂ ਸਾਸਾਂ ਕੇਜਰੀਵਾਲ ਤੇ ਰਾਘਵ ਚੱਡੇ ਦੀਆਂ दारू ਦਾ ਜਾਂ ਕੈਸ ਦੇ ਇਲਜ਼ਾਮ ਲਾ ਕੇ ਤੈਨੂੰ ਇਹ ਮੁੱਖ ਮੰਤਰੀ ਦੀ ਕੁਰਸੀ ਤੋਂ ਤੈਨੂੰ ਲਾਉਣਗੇ ਸੁਣ ਨੂੰ ਮੈਂ ਇਹ ਦੱਸਣਾ ਹੁਣ मेरी ਗੱਲ ਸੁਣ ਲੋ ਇਹਨਾਂ ਨੇ ਜਿਹੜਾ ਉੱਥੇ ਗੈਂਗ ਰੱਖਿਆ ਹੋਣਾ ਆਈਟੀਆਈ ਸੈੱਲ ਜਿਹੜਾ ਇਹਨਾਂ ਦਾ बनाया ਬਣਾਇਆ ਵਿਆਗਾ ਨਾ 10000 ਕੰਪਿਊਟਰ ਚੰਡੀਗੜ੍ਹ ਧਰੀ ਬੈਠਿਆ ਟਾਈਪਿੰਗ ਕਰੀ ਬੈਠੇ ਗੰਦੇ ਕਮੈਂਟ ਦਿੱਲੀ ਦੇ ਬੰਦੇ ਆ ਉਹ ਤਾਂ ਪੰਜਾਬਦਿਆਂ ਨੂੰ ਰੁਜ਼ਗਾਰ ਦੇ ਦਿਓ ਉਹ ਤਾਂ ਘੱਟੋ ਘੱਟ ਉਹ ਗਾਲਾਂ ਕੱਢਣ ਵਾਲਾ ਤਾਂ ਪੰਜਾਬਦਿਆਂ ਨੂੰ ਰੁਜ਼ਗਾਰ ਦੇ ਦਿਓ ਪਰ ਪੰਜਾਬ ਦੇ ਗਾਲਾਂ ਨਹੀਂ ਇਹਨਾਂ ਨੇ ਦਿੱਲੀ ਤੋਂ 10000 ਬੰਦਾ ਭਾਇਆਗਾ ਉਹਨਾਂ ਨੂੰ ਗੰਦੇ ਕਮੈਂਟ ਲਿਖ ਕੇ ਦਿੱਤੇ ਪਿਆ ਵੀ ਜਿਹੜਾ ਝਾੜੂ ਦੇ ਖਿਲਾਫ ਬੋਲਦਾ ਉਹਦੀ ਮਾਪੇਣ ਇੱਕ ਕਰ ਦਿਓ ਕਮੈਂਟਾਂ 'ਚ ਇਹ ਗਾਲਾਂ ਕੱਢਦੇ ਆ ਪੂਰਾ ਇਹਨਾਂ ਨੇ ਜਿੰਨਾ ਕਹਦੇ ਉਹਨਾਂ ਗੰਦ ਪਾਸੜੇ ਗੈਂਗ ਆ ਇੱਕ ਤਰ੍ਹਾਂ ਦਾ ਗੈਂਗ ਆ ਇਹ ਮੈਨਾਂ ਮਹੀਨੇ ਦੀ ਖਤਮ ਹੋ ਗਈ ਕਾਲੀ ਕਾਂਗਰਸ ਨਾਲ ਵੀ ਮਾੜੇ ਨਿਕਲ ਗਏ ਜਿਹਨੇ ਗਾਲਾਂ ਕੱਢਣੀਆਂ ਜਿੰਮੇ ਕੱਢਣੀਆਂ ਕੱਢੀ ਜਾਓ ਫੇਕ ਕੱਢ ਲਓ ਕੋਈ ਮਰਜ਼ੀ ਕਰਿਓ ਆਪਾਂ ਸੱਚ ਤੇ ਬੋਲਾਂਗੇ ਮੈਨੂੰ भी ਰੇੜੀ रेड ਮੁੱਦਾ मुद्दा ਉਠਾਤਾ उठाता ਕਰਤੇ ਕਿਉਂ है ਬਈ ਅਸੀਂ ਗਰੀਬਾਂ ਨਾਲ ਮਜ਼ਦੂਰਾਂ ਨਾਲ ਕਿਉਂ ਨਾ ਖੜੀਏ ਖੜਾਂਗੇ ਸਭ ਕੁਝ ਕਰਾਂਗੇ ਤੇ ਮੇਰੀ ਗੱਲ ਹੋਰ ਸੁਣ ਲੋ ਭਗਵੰਤ ਮਾਨਾ ਤੈਨੂੰ ਕੇਜਰੀਵਾਲ ਤੇ ਇਹ ਰਾਗਵ ਚੱਡਾ ਫੇਲ ਕਰਨਗੇ ਜਿੱਧਰ ਮਰਜੀ ਭੱਜਲਾ ਤੂੰ ਤੇਰਾ ਇਹ ਜਲੂਸ ਕੱਢਣੇ ਕੱਢਣਗੇ ਹੁਣ ਭੌਂਕ ਕਮੈਂਟਾਂ ਚ ਕੀ ਭੌਂਕ ਦਿਆਂ ਇਹ ਤੁਹਾਡਾ ਸਾਰਾ ਇਹ ਜਿਹੜਾ ਤੁਸੀਂ ਗੰਦ ਪਾਉਨੇ ਹੋ ਗਾਲਾਂ ਕੱਢਦੇ ਹੋ ਇਹ ਸਾਰਾ ਤੁਹਾਡਾ ਮੁੱਲ ਦਾ ਕੰਮ ਆ ਉਥੇ 10000 ਉੱਥੇ ਕਮੈਂਟ ਟਾਈਪ ਕੀਤੇ ਪਰ ਉਹੀ ਗੰਦ ਇੱਥੇ ਲਿਖੀ ਜਾਂਦੇ ਰਹਣੇ ਹੋ ਪਰ ਸੱਚ ਦਾ ਸਾਥ ਹੀ ਰਹਿਣਾ ਜੇ ਇਹ ਲਿਖ ਕੇ ਗੰਦ ਫੇਰ ਕੀ ਹੋ ਜਾਊਗਾ ਫੇਰ ਵੀ ਰੇੜੇ ਉਹਦਾ ਵਿਰੋਧ ਕਰਨਗੇ ਰੇੜੀਆਂ ਵਾਲੇ ਫੇਸਬੁੱਕ ਤੋਂ ਠਾ ਲੋਂਗੇ ਵੀਡੀਓ ਪਾਉਨੋਂ ਗੰਦ ਪਾਉਨੋਂ ਤੇ ਰੇੜੀਆਂ ਵਾਲੇ ਵੱਡੀ ਰੋਡ ਜਾਮ ਕਰ ਲੈਣਗੇ ਉੱਥੋਂ ਤਾਂ ਨਹੀਂ ਠਾ ਲੋਂਗੇ ਥੱਲੇ ਆ ਕੇ ਤਾਂ ਠਾ ਲੋਂਗੇ ਭਗਵੰਤ ਮਾਨ ਇਹ ਸਹੀ ਲੱਗਦਾ ਭਗਵੰਤ ਮਾਨ ਤੋਂ ਵੀ ਐਲਾਨ ਕਰਾ ਕਰਾਏ ਨੂੰ ਵੀ ਫੇਲ ਕਰ ਦੇਣਗੇ ਕਿਉਂਕਿ ਨੋਟੀਫਿਕੇਸ਼ਨ ਭਗਵੰਤ ਮਾਨ ਕੋਈ ਯਾਰੀ ਨਹੀਂ ਉਹ ਕੇਜਰੀਵਾਲ ਨਹੀਂ ਕਰਦਾ ਕੇਜਰੀਵਾਲ ਇਹਨੂੰ ਫੁੱਲ ਬਦਨਾਮ ਕਰ ਦੂ ਜਿੰਨਾ ਵੀ ਇਹ ਤੋਂ ਜਿੰਨਾ ਵੀ ਯਾਰ ਹੁੰਦਾ ਉਹਨਾਂ ਇਹ ਕੇਜਰੀਵਾਲ ਤੇ ਰਾਗ ਵਿੱਚ ਅੱਡਾ ਇਹਨੂੰ ਬਦਨਾਮ ਕਰ ਦੇਣਗੇ ਭਵੰਤਮਾਨਾ ਹੁਣ ਵਿੱਚ ਕਹਿੰਦੇ ਯਾਰ ਇਹਨਾਂ ਨੂੰ ਤੁਸੀਂ ਕਾਲੀ ਕਾਂਗਰਸ ਨੂੰ ਨਹੀਂ ਬੋਲੇ 70 ਸਾਲਾਂ ਦੇ ਬੋਲੇ ਸੀ ਗੰਦ ਪਾਏ ਸੀ ਉਹਨਾਂ ਨੂੰ ਤਾਂ ਹੀ ਦਵੱਲਿਆਗਾ ਇੱਕ ਦੀਆਂ ਤਿੰਨ ਸੀਟਾਂ ਹੀਆਂ ਇੱਕ ਦੀਆਂ 18 ਸੋਨ ਨੂੰ ਲਿਆਂਦਾ ਸੀ ਅੱਜ ਲੋਕੋ ਜੇ ਹੋ ਕਹੋ ਆਮ ਆਦਮੀ ਪਾਰਟੀ ਨੂੰ ਖਿੱਚ ਕੇ ਰੱਖਣ ਦੇ ਵਿਰੁੱਧ ਬੋਲਦੇ ਰਹੋ ਫੇਰੇ ਚੰਗੇ ਕੰਮ ਕਰਨਗੇ ਪਹਿਲਾਂ ਇਹਨਾਂ ਨੇ ਕਿਸਾਨਾਂ ਵਾਲੇ ਬਰੰਟ ਕੱਢੇ ਹੁਣ ਵਿੱਚ ਕਹਿੰਦੇ ਹੈਗੇ ਕਾਂਗਰਸ ਨੇ ਕੱਢਤੇ ਹੁਣੇ ਕੱਢਤੇ ਗੱਲ ਇਹ ਨਹੀਂ ਯਾਰ ਵੀ ਕਾਂਗ ਕਮਾਲ ਆ ਯਾਰ ਵੀ ਕਾਂਗਰਸ ਦੇ ਬਰੰਟ ਕੱਢੇ ਵੇ ਹੁਣ ਫੜਨਾ ਹੈ ਤੂੰ ਕਿਸਾਨਾਂ ਨੂੰ ਸਰਕਾਰ ਤਾਂ ਸੋਡਿਓ ਤੁਸੀਂ ਕੈਨਸਲ ਕਰ ਸਕਦੇ ਸੀਗੇ ਕੋਈ ਅਸੇ ਫੜਨੇ ਜ਼ਰੂਰੀ ਸੀ ਕਿਸਾਨ ਵੀ ਫੜਨੇ ਆ ਵੀ ਕਹਿੰਦੇ ਇਹਨਾਂ ਦੀ ਝੁੱਟੀ ਦੇਖਣੀ ਜੀ ਫੜਨੇ ਆ ਇਹ ਗਾਲੇ ਆ ਵੀ ਇਹ ਗੰਦ ਪਾ ਰਹੇ ਆ ਇਹਨਾਂ ਨੇ ਬਹੁਤ ਫੇਕ ਸਿਸਟਮ ਚਲਾ ਰੱਖਿਆ नहीं ਜਿੰਨਾਂ ਨੂੰ ਨਹੀਂ ਪਤਾਗਾ ਕਮੈਂਟਾਂ 'ਚ ਗਾਲਾਂ ਜਿਵੇਂ ਮੰਨ ਲਓ ਤੁਸੀਂ ਝਾੜੂ ਵਿਰੁੱਧ ਬੋਲਾਂਗੇ ਜਿਹੜੇ ਤੁਹਾਨੂੰ ਕਮੈਂਟਾਂ 'ਚ ਗਾਲਾਂ ਦਿੰਦੇ ਆ ਉਹ ਪੈਸਿਆਂ ਵਾਲੇ ਬੰਦੇ ਦੇ ਰਹੇ ਆ ਉਹਦੇ 10-10 15-15 ਹਜ਼ਾਰ ਤੱਕ ਨੇ ਮੁੰਡੇ ਚੰਡੀਗੜ੍ਹ ਠਾਏ ਵੇ ਆ ਫਿਰ ਜਦੋਂ ਤੁਸੀਂ ਵੀਡੀਓ ਪਾਉਣੇ ਦੀ ਰੀਚ ਮਾਰ ਦਿੰਦੇ ਆ ਇਹ ਵੀਡੀਓ ਛੋਡੀ ਚੱਲਣ ਨਹੀਂ ਦਿੰਦੇ ਰਿਪੋਰਟਾਂ ਕਰਦੇ ਜਿਵੇਂ ਮੈਂ ਵੀਡੀਓ ਪਾਤੀ ਇਹਦੀ ਰਿਪੋਰਟ ਕਰਨਗੇ ਮੇਰਾ ਪੇਜ ਤੇ ਵੀ ਵੀਡੀਓ ਚੱਲੇ ਜਿਹੜਾ ਵੀ ਇਹਨਾਂ ਦੇ ਵਿਰੁੱਧ ਬਗਾਵਤ ਕਰਦਾ ਪੂਰੇ ੱਤਕਾ ਕਰ ਦਿਆ ਹੈ ਪੂਰਾ ੱਤਕਾ ਆਈਟੀ ਸਾਲ ਲੈਨ ਦਾ ਇਹ ਪੂਰਾ ਗੰਦ ਪਾਉਂਦੇ ਐ ਇਹ ਪੂਰਾ ਜਿੰਨਾ ਕੁਛ ਜਿੰਨਾ ਕੈਂ ਬਰੋ ਇਹਨਾਂ ਤੋਂ ਡਰੋ ਨਾ 70 ਸਾਲਾਂ ਇਕੱਲੀ ਕਾਂਗਰਸੀਆਂ ਨੇ ਤਾਂ ਹੀ ਆਪਾਂ ਨੂੰ ਲੁੱਟਿਆ ਆਪਾਂ ਨਾਲ ਵਿਰੋਧ ਬੋਲੇ ਨਹੀਂ ਇਹਨਾਂ ਦਾ ਜਲੂਸ ਕੱਢ ਕੇ ਰੱਖੋ ਜੇ ਕੰਮ ਕਰਾਉਣੇ ਆ ਠੀਕ ਹੈ ਹੁਣ ਇਹ ਕਹਿੰਦੇ ਸੀ ਰਿਸ਼ਮਤਾ ਬੰਦ ਕਰਤੀਆਂ ਸਮਾਂ ਦੀ ਰਿਸ਼ਮਤਾ ਅਸਰ ਵੱਧ ਲੈਣ ਲੱਗੇ जिने पैसे लेने आके कहता चाले अफसर कहता चाले खोखे वाले नु फड़ा दियो तो मैं फाड़ लूंगा जिने पैसे लेने ले ले ले लंदे आ जिथे ਭਵੰਤਮਾਨ ਸਹੀ ਆ ਨਾਲ ਖੜਾਂਗੇ ਜਿੱਥੇ ਗਲਤ ਆ ਵਿਰੁੱਧ ਚੱਲਾਂਗੇ ਆ ਬਾਈ ਕਹਿੰਦਾ ਤੂੰ ਭਵੰਤਮਾਨ ਦੀ ਭਵੰਤਮਾਨ ਦੀ ਸਪੋਰਟ ਉੱਥੇ ਕਰੂੰ ਜਿੱਥੇ ਸਹੀ ਆ ਪਰ ਕੇਜਰੀਵਾਦ ਤੇ ਚੱਡਾ ਨੂੰ ਬਦਨਾਮ ਕਰ ਰਿਹਾ ਸਿੱਧੀ ਗੱਲ ਆ ਆਪਾਂ ਮੈਂ ਸ਼ੁਰੂ ਤੋਂ ਮੈਨੂੰ ਕੰਮ ਕਿਆ ਦੇਣੀਆਂ ਆਈਟੀਐ ਸੈਲ ਤੋਂ ਗਾਲਾਂ ਅੰਬਾਉਣੀਆਂ ਜਿਹੜਾ ਕੋਈ ਕਰਨਾ ਕਰ ਲੋ ਪਰ ਜਮਾ ਆਪਾਂ ਸੱਚ ਬੋਲਾਂਗੇ ਅੱਜ ਰੇੜੀ ਵਾਲਾ ਜਿਹੜਾ ਮੁੱਦਾ ਠਾਇਆ ਬਹੁਤ ਇਹ ਪੜਕੇ ਬਹੁਤ ਕੁਸ਼ ਕੀਤਾ ਇਹਨਾਂ ਨੇ ਹੁਣ ਆ ਦੇਖ ਲੋ ਬਹੁਤ ਫੇਕ ਐੜੀਆਂ ਤੋਂ ਲੱਗੇ ਪਿਆ ਕੋਈ ਮਰਜ਼ੀ ਕਰੀ ਜਾਓ ਯਾਰ ਐਵੇਂ ਕੰਮ ਨਹੀਂ ਚੱਲਣਾ ਸਚਾਈ ਤਾਂ ਸਚਾਈ ਰਹਿਣੀ ਐ ਜੇ ਤੁਸੀਂ ਰੇੜੀ ਵਾਲੇ ਨੇ ਧੱਕਾ ਕਰਿਆ ਤਾਂ ਇਹਦਾ ਹੱਲ ਕੱਢਣਾ ਹੀ ਪੈਣਾ ਕੱਢਣੀ ਪੈਣਾ ਗਰੀਬਾਂ ਨੂੰ ਮਾਰੀ ਜਾਂਦੇ ਮਸਾ 20 ਉਹ मेरी ਗੱਲ ਸੁਣ ਲਓ 700 ਕਰੋੜ ਆਬਾਦੀ ਆ ਦੇਸ਼ ਦੀ ਕਿੰਨਾ ਮੁਲਖ ਬੇਲਾ ਫਿਰਦਾ ਕਿੰਨੇ ਬੇਰਜਗਾਰ ਆ ਜੇ ਕੋਈ ਬੰਦਾ ਦਾ ਸਾਧਨ ਬਣਾ ਕੇ ਪਰਮਨਟ ਗੱਡੀਆਂ ਵਾਲਿਆਂ ਦਾ ਵੀ ਹੱਲ ਦੱਸੋ ਜਿਹੜਾ ਕੋਈ ਬੰਦਾ ਆ ਉਹਦਾ ਕੋਈ ਸਾਧਨ ਬਣਾ ਕੇ ਰੋਜੀ ਰੋਟੀ ਕਮਾਉਂਦਾ ਉਹਨਾਂ ਦੇ ਤੁਸੀਂ ਵਿਰੁੱਧ ਚੱਲਦੇ ਹੋ ਸੁਣੋ ਮੈਂ ਦੱਸ ਦਿੰਨਾ ਇੱਕ ਗੱਲ ਹੋਰ ਮੇਰੀ ਸੁਣ ਲਓ ਜਿੰਨੀ ਵੀ ਦਿੱਲੀ ਤੋਂ ਜਿੰਨੀਆਂ ਵੀ ਪਾਰਟੀਆਂ ਚੱਲਣਗੀਆਂ ਉਹ ਕਦੇ ਪੰਜਾਬ ਜਿੰਨਾ चर ਤੁਸੀਂ ਪੰਜਾਬ ਦੀ ਆਪ ਦੀ ਪਾਰਟੀ ਨਹੀਂ ਚਲਾਉਂਦੇ ਉਹਨਾਂ ਚਿਰ ਸੋਡਾ ਭਲਾ ਹੋਈ ਨਹੀਂ ਸਕਦਾ ਹੋਈ ਨਹੀਂ ਸਕਦਾ ਸੁੰਨੂ ਗਾਲਾਂ ਹੀ ਪਹਿਣੀਆਂ ਪਰ ਰੇੜੀ ਵਾਲੇ ਦੇ ਹੱਕ ਜਮਦਾ ਬੋਲਦਾ ਰੂੰ ਜਿੰਨਾ ਚਿਰ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਜਿੱਥੇ ਵੀ ਆਪ ਸਰਕਾਰ ਧੱਕਾ ਕਰੂ ਵਿਰੁੱਧ ਬੋਲਾਂਗੇ ਜਿੱਥੇ ਚੰਗੇ ਕੰਮ ਕਰਾਂਗੇ ਨਾਲ ਇਹ ਕਰਨਗੇ ਉੱਥੇ ਨਾਲ ਖੜੇ ਪਗਮੰਤ ਮੰਨਣਾ पर याद ਰੱਖੀ ਦਿੱਲੀ ਕਿਤੇ ਪੰਜਾਬ ਦੀ ਨਹੀਂ ਹੋਈ ਤੈਨੂੰ ਰਾਗਵ ਚੱਡਾ ਤੇ ਕੇਜਰੀਵਾਲ ਇੰਨਾ ਬਦਨਾਮ ਕਰ ਦੇਣਗੇ ਤੇਰਾ ਜਲੂਸ ਕੱਢ ਦੇਣਗੇ ਹੁਣ ਤੇਰਾ ਕਿੰਨਾ ਰੌਲਾ ਪਈ ਜਾਂਦਾ ਵੀ ਤੂੰ ਬਾਹਰਲੇ ਸੂਬਿਆਂ ਨੂੰ ਨੌਕਰੀਆਂ ਦੀ ਜਾਂਦਾ ਐਮਐਲਏ ਦੀਆਂ ਪੈਨਸ਼ਨਾਂ ਨਹੀਂ ਗੰਦ ਲਿਖਦੇ ਆ ਕਮੈਂਟਾਂ 'ਚ ਕਿਵੇਂ ਇਹਨਾਂ ਦਾ ਆਈਟੀਆਈ ਸੈੱਲ ਕੀ ਕੁਛ ਕਰਦੇ ਆ ਇਹ ਠੀਕ ਆ ਜਿਹੜੇ ਭਗਤ ਬਣੇ ਵਿਆ ਸੱਚ ਤੇ ਖੜੋ ਸੱਚ ਤੇ ਭਗਤ ਨਾ ਕਿਸਦੇ ਬਣੋ ਕਾਲੀ ਕਾਂਗਰਸ ਦੇ ਭਗਤ ਬਣੇ ਸੀ ਤਾਂ ਹੀ ਵੀ ਵੀਡੀਓ ਨਾ ਕਰ ਕਰ ਪਾਉਂਦੇ ਕੋ ਮਰਜ਼ੀ ਕਰੀ ਜਾਓ ਚਲੋ ਮੇਰੀਆਂ ਵੀਡੀਓ ਦੀਆਂ ਰਿਪੋਰਟਾਂ ਜੋ ਕੁਝ ਕਰਨਾ ਕਰ ਲੋ ਪਰ ਜਿਹੜਿਆਂ ਦੀ ਰੋਟੀ ਜਿਹਦੇ ਘਰੇ ਪੱਕਣੋਂ ਸਾੜ ਗਈ ਉਹ ਤਾਂ ਰੋੜਾਂ ਤੇ ਬਹਿ ਜਾਣਗੇ ਵੱਡੀਆਂ ਤੇ ਉਹਨਾਂ ਦਾ ਹੱਲ ਕੀ ਕਰੋਗੇ ਜਿਹੜੇ ਵੱਡੀਆਂ ਰੋੜਾਂ ਤੇ ਬਹਿ ਆਇਂਦਰ ਜਾ ਕੇ ਗੱਪ ਮਾਰੀਂਦਾ ਹਮਾਜਲ ਤੇ ਗੁਜਰਾਤ ਤੇ ਕਹਿੰਦਾ ਪੰਜਾਬ ਤੇ ਭ੍ਰਿਸ਼ਟਾਚਾਰ ਖਤਮ ਕਰਤਾ ਪੰਜਾਬ ਤੇ ਬਿਜਲੀ ਫਰੀ ਕਰਤੀ ਕਿਹੜੀ ਫਰੀ ਫਰੀ ਕੀਤੀ ਆ 1 ਕਿਲੋਵਾਟ ਵਾਲੇ ਚ ਤਾਂ ਮਨ ਲੈ ਪਿਆ ਪਿੰਡ ਚ ਕੋਈ ਘਾਰ ਹੀ ਨਹੀਂ ਆਉਂਦਾ ਠੀਕ ਆ ਬਾਈ ਕੈਮਰੋ ਕੈਮ ਫੇਰ ਹਲੂਗਾ ਨਹੀਂ ਇਹ ਇਹ ਵੀ ਛੋੜਨਾ ਪੈੜੀ ਕਰਨਗੇ ਰੇੜੀਆਂ ਵਾਲਾ ਕੰਮ ਜਿਹੜਾ ਬੰਦ ਕਰਾਇਗਾ ਇਹ ਫੇਰ ਵੀ ਜਿਹੜੀ ਪੰਜਾਬ ਜਿਹੜੀ ਦਿੱਲੀ ਤੋਂ ਪਾਰਟੀ ਪਾਰਸੋ ਬਣਾ ਲੋ ਪਾਰਟੀ ਸੋਨੂ ਅੱਡ ਬਣਾਉਣੀ ਪੂ ਹੁਣ ਇਹ ਧਮਕੀਆਂ ਦਿੰਦੇ ਆ ਪ੍ਰਸ਼ਾਸਨ ਤੋਂ ਫੋਨ ਕਰਾਉਂਦੇ ਆ ਲੀਡਰਾਂ ਦਾ ਛੋਟੇ ਮੋਟਿਆਂ ਤੋਂ ਕਰਾਈ ਜਾਂਦੇ ਆ ਜਿੱਤੋਂ ਮਰਜ਼ੀ ਕਰਾਈਓ ਮੈਂ ਦਾ ਸੱਚ ਤੇ ਬੋਲੂਗਾ ਮੈਨੂੰ ਕਹਿੰਦੇ ਤੂੰ ਰੇੜੀ ਵਾਲਾ ਮੁੱਦਾ ਕੋ ਉਠਾਇਆ ਸਾਰੀ ਦੁਨੀਆ ਠਾਰੀ ਆ ਮੈਂ ਠਾਦਾ ਕੀ ਹੋਗਾ ਸਾਰੀ ਦੁਨੀਆ ਮੈਨੂੰ ਕਹਿੰਦੇ ਪਹਿਲਾਂ ਵੀਡੀਓ ਕੱਪਾਈ ਆ ਪਾਉਣੀ ਨਹੀਂ ਹੱਕ ਸੱਚ ਤੇ ਖੜਾਂਗੇ ਯਾਰ ਸਾਰੀ ਪਾ ਰਹੇ ਆ ਤੇ ਗੱਲ ਬਈ ਉਹਨਾਂ ਨੇ ਇਹ ਝਾੜੂ ਦੇ ਭਗਤ ਨਾ ਬਣੋ ਫੋਕੇ ਪਹਿਲਾਂ ਕਾਲੀ ਕਾਂਗਰਸ ਦੇ ਭਗਤ ਬਣ ਕੀ ਇੰਨਾ ਕੁ ਸੋਇਆ ਆਪਣੇ ਨਾਲ ਇਹਨਾਂ ਦੇ ਨੱਕ ਤੇ ਮਾਰਾ ਕਰੋ ਜਿੱਥੇ ਗਲਤ ਆ ਕੈਮਰਾ ਹੋ ਠੀਕ ਆ ਜਿਹੜਾ ਪਾਚਾ ਕਰਨਾ ਜਿਹੜਾ ਕੁਝ ਕਰਨਾ ਕਰ ਦਿੰਦੇ ਇਹ ਜਿਹੜੇ ਵੀ ਆਈਟੀਆਈ ਸੈੱਲ ਜਿਹੜਾ ਕਮੈਂਟਾਂ 'ਚ ਗੰਦ ਪਾਉਂਦਾ ਗਾਲਾਂ ਕੱਢਦਾ ਇਹ ਸਾਰਾ ਦਿੱਲੀ ਤੋਂ ਚੱਲ ਰਿਹਾ ਦਿੱਲੀ ਤੋਂ ਦਿੱਲੀ ਤੋਂ ਇਹਨਾਂ ਨੇ ਬੰਦੇ ਚੰਡੀਗੜ੍ਹ ਭਾਏ ਵੇ ਪਹਿਲਾਂ ਯਾਰ ਕਹਿੰਦੇ ਤਾਂ ਹੈਗੇ ਕਹਿੰਦੇ ਵੀ ਸਾਰ ਨੂੰ ਵੱਧ ਸੋਸ਼ਲ ਮੀਡੀਆ ਕਿਦਾ ਇਰੇ ਲੋਕਾਂ ਦੀਆਂ ਵੀਡੀਓ ਉੱਥੇ ਰੋਕ ਦਿੰਦੇ ਆ ਲੋਕਾਂ ਦੇ ਘਰਾਂ 'ਚ ਨਹੀਂ ਜਾਣਦੇ ਜੇ ਕਿਸੇ ਦੀ चलनी 10 ਲੱਖ ਚਲਣੀ ਆ ਤਾਂ पूरा ਚੱਲਣ पैसा ला ਪੂਰਾ ਫੁੱਲ ਪੈਸਾ रोको ना ਆ ਤੇ ਚਿੱਟਾ ਰੋਕੋ ਨਾ ਬਾਈ ਕਹਿੰਦਾ ਰੋਕਣ ਦਾ ਚਿੱਟਾ ਚਿੱਟਾ ਰੋਕੋ ਗਰੀਬਾਂ ਨਾਲ ਕੋ ਧੱਕਾ ਕਰ ਦਿਆ ਸਾਰਿਆਂ ਨੂੰ ਵੱਦ ਚੋਣ ਪ੍ਰਚਾਰ ਇਹ ਗਰੀਬਾਂ ਨੇ ਕੀਤਾ ਸੀ ਝੋਡਾ ਰੇੜੀਆਂ ਦੇ ਝੰਡੇ ਲਾ ਸਾਰਾ ਕੋ ਕੀਤਾ ਉਹ ਅੱਜ ਵੀਡੀਓ ਸੁਣ ਮੈਂ ਦਿਖਾਈ ਤਾ ਗਿਆ ਬਾਬਾ ਕਹਿੰਦਾ 2-2000 ਠੀਕ ਹੈ ਹਾਂ ਬਾਈ ਕਹਿੰਦਾ ਉਹ ਦਿਨ ਦੂਰ ਨਹੀਂ ਜਦੋਂ ਟਰਾਲੀ ਨੂੰ ਵੀ ਇਹ ਕਹਿਣਗੇ ਗੱਲ ਪੱਕੀ ਆ ਬਾਈ ਆ ਹੁਣ ਮੋਟਰਸਾਈਕਲ ਪਿੱਛੇ ਰੇੜੀ ਨੂੰ ਉਠਾਉਂਦੇ ਆ ਨਾ ਉਹ ਦਿਨ ਦੂਰ ਨਹੀਂ ਹੈਗਾ ਵੀ ਜਦੋਂ ਇਹ ਕਹਿਣਗੇ ਵੀ ਟਰੈਕਟਰ ਪਿੱਛੇ ਟਰਾਲੀ ਕਿਉਂ ਪਾਈ ਆ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹ ਇਹ ਗੱਲ ਕਹਿਣਗੇ ਵੀ ਟਰੈਕਟਰ ਪਿੱਛੇ ਟਰਾਲੀ ਇਥੇ रोज ਰੋਜ਼ ਰੋਜ਼ ਆਉਣਾ ਪਰਚਾ ਪਾਉਂਦੇ ਆ ਪਾਉਣ ਦੇ ਜਿਹੜਾ ਕੁਸ ਹੁੰਦਾ ਹੋਣ ਦੇ ਕੈਮਰਾ ਉਹ ਝਾੜੂ ਦੇ ਵਿਰੁੱਧ ਬੋਲੋਗੇ ਫਿਰ ਤਾਂ ਹੱਲ ਨਹੀਂ ਕੋਈ ਹੱਲ ਨਹੀਂ ਹੈਗਾ ਠੀਕ ਆ ਕਿਵੇਂ ਗਰੀਬਾਂ ਨਾਲ ਧੱਕਾ ਕਰੀਂਦਾ ਕਿਵੇਂ ਉਹ ਪੋਸਟਰ ਲਾਉਂਦੇ ਸੀ ਕਿਵੇਂ ਉਹ ਭੱਜੇ ਫਿਰਦੇ ਸੀ ਰੇਡੀਆਂ ਤੇ ਲਿਖੀ ਫਿਰਦੇ ਸੀ ਇੱਕ ਮੌਕਾ ਆਪ ਸਰਕਾਰ ਨੂੰ हां ਇਹੜੇ ਪਿੱਛੇ 70 ਸਾਲ ਵਿੱਚ ਕਹਿੰਦੇ 70 ਸਾਲਾਂ ਦੇ ਨਹੀਂ ਬੋਲੇ ਇਦਾਂ ਕਿੰਨੇ ਦੇ ਬੋਲੀ ਜਾਂਦੇ ਕਾਂਗਰਸ ਤੇ ਅਕਾਲੀਆ ਦੇ ਵਿਰੁੱਧ ਸੋਨੂੰ ਤਾਂ ਹੀ ਲਿਆਂਦਾ ਸੀ ਵੀ ਤੁਸੀਂ ਕੋਲ ਡੱਕਾ ਤੋੜੋਗੇ ਤੁਸੀਂ ਵੀ ਗੰਦ ਪਾਈ ਜਾਂਨੇ ਹੋ ਠੀਕ ਆ ਆ ਭੌਂਕੀ ਜਾਂਦਾ ਇਹੀ ਗੱਲਾਂ ਬਾਤਾਂ ਵੀਡੀਓ ਸ਼ੇਅਰ ਕਰ ਦਿਓ ਰੇਡੀ ਵਾਲੇ ਠੋਕ ਕੇ ਖੜੇ ਆ ਤੇ ਠੋਕ ਕੇ ਖੜੇ ਰਹਾਂਗੇ ਧੰਨਵਾਦ ਜੀ